আসসালামু আলাইকুম আজ মই apna pher corona de gaana ve aa sunna na lokanu loko ukde vich pher corona di dusri lahar vi par land kar chuki hai koi te do hafde ho chuke ne loki bade bade birhiyane ਕਰੇ ਸਮਝ ਦਿਨਾਂ ਛੁੱਟੀਆਂ ਵੀ ਉਹਨਾਂ ਦੀਆਂ ਠੀਕ ਨਾ ਹੋ ਸਕੀਆਂ ਲੰਡਨ ਦੇ ਵਿੱਚ ਟੀਅਰ 4 ਆ ਗਿਆ ਏ ਜੋ ਕਿ ਆਪਣੇ ਰਿਸ਼ਤੇਦਾਰਾਂ ਦੇ ਘਰ ਵੀ ਜਾ ਕੇ ਨਹੀਂ ਮਿਲ ਸਕਦੇ ਓਨਲੀ ਜਾ ਕੇ ਕੋਈ ਚੰਦ ਕੈਂਡਿਆਂ ਵਾਸਤੇ ਬੈਠਣਗੇ ਰਾਤ ਵੀ ਨਹੀਂ ਰਹਿ ਸਕਦੇ ਉਸ ਤੋਂ ਬਾਅਦ ਪੂਰੇ ਯੂਰਪ ਦੇ ਵਿਚ ਆ ਗਿਆ ਰਵਿੰਦੇ ਵਿੱਚ ਵੀ ਪਹੁੰਚ ਚੁਕਾ ਹੈ ਉਸ ਤੋਂ ਬਾਅਦ ਇਸਨ ਯਰਬਲ ਵੀ ਪਹੁੰਚਿਆ ਹੋਇਆ ਸਾਰੀਆਂ ਫਲਾਈਟਾਂ ਬੰਦ ਹੋ ਗਈਆਂ ਨੇ ਯੂਕੇ ਦੇ ਵਿੱਚ ਕੋਈ 60 ਕੰਟਰੀਆਂ ਦੀਆਂ ਫਲਾਈਟਾਂ ਨਹੀਂ ਆ ਸਕਦੀਆਂ ਨਾ ਜਾ ਸਕਦੀਆਂ ਨੇ ਬਾਕੀ ਆਪਣੇ ਬਾਗਸਾਨ ਦੇ ਵਿੱਚ ਵੀ ਦੁਬਾਰਾ ਕਰੋਨਾ ਵਾਇਰਸ ਆਇਆ ਹੋਇਆ ਤੇ ਦੇਖੋ ਤੁਸੀਂ ਆਪਣਾ ਪੀਡੀਐਮ ਵਾਲੇ ਉਹ ਮੌਲਵੀ ਆਪਣੀਆਂ ਤਕਰੀਰਾਂ ਪਿਆ ਕਰਦਾ ਕਦੀ ਉਧਰ ਜਾਂਦਾ ਕਦੀ ਉਧਰ ਜਾਂਦਾ ਉਹ ਛਮਕ ਝੱਲੋ ਨਵਾਗਿਰੀ ਸਾਹਿਬ ਦੀ ਵੀ ਕਰੋਨਾ ਬਚਾ ਦੇਨ ਪਾਕਿਸਤਾਨ ਦੇ ਵਿੱਚ ਵੀ ਕਰਦਾ ਤਬਾਈਆਂ ਮਚਵਾ ਦੇਣੀਆਂ ਨੇ ਕਿ ਅਮਰੀਕਾ ਦੇ ਵੇਜ ਕਰੋਨਾ ਨੇ ਤਬਾਈਆਂ ਮਚਾ ਦਿੱਤੀਆਂ ਨੇ 313000 ਬੰਦੇ ਅੱਜ ਤੱਕ ਮਰ ਚੁੱਕੇ ਨੇ ਅੱਜ 26 ਦਸੰਬਰ ਹੈ ਮਗਰ ਉਹ ਤੇ ਵੀ ਦੇਖੋ ਉਹਨਾਂ ਆਪਣੀਆਂ ਕਰਨ ਹੈ ਫਲੋਰੀਡਾ ਕਾਰਲਾ ਕੋ ਆਪਣੀਆਂ ਸ਼ੀਬਿਆ ਕਰਤਾ ਜਾ ਕੇ ਗਲਫ ਵੇਖੇੜਦਾ ਨਾ ਹੁਣ ਤਸਕਤ ਪਿਆ ਕਰਦਾ ਨਾ ਬਿਲੀਅਨ ਡਾਲਰ ਤੇ ਅਮਰੀਕਾ ਨੂੰ ਪੈਸਾ ਹਰ ਅਮਰੀਕਨ ਨੂੰ 60 ਡਾਲਰ ਦੇਣਗੇ ਤਬਾਈ ਮੁਜਾਦਦੀਏ ਕਰੋਨਾ ਨੇ ਉਥੇ ਤੇ ਇਹ ਆਪਣਾ ਲੋਕੋ ਖਿਆਲ ਕਰੋ ਕਿਉਂਕਿ ਦੇ ਵਿੱਚ ਵੀ ਬੰਦੇ ਬੜੇ ਪਰਨਾ ਨੇ ਇੱਥੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਮਿਲ ਸਕੇ ਜਾ ਕੇ ਸਾਰਾ ਕੁਝ ਉਹਨਾਂ ਨੇ ਗਰੋਸਰੀਆਂ ਬੜੀਆਂ ਖਰੀਦੀਆਂ ਸਨ ਮਗਰੋ ਸਾਰੀਆਂ ਦਾ ਚਲੇ ਗਈਆਂ ਤੂੰ ਕਰੋਨਾ ਨੇ ਚੰਡੇ ਗੱਡ ਲਚੇ ਨੇ ਫੇਰ ਸਾਰ ਜੁਨ ਯੂਕੇ ਦੇ ਚਾਰ ਨੇਸ਼ਨਾਂ ਦੇ ਵਿੱਚ ਵੇਬ ਬੰਦ ਪਿਆ ਆਏ ਵੀ ਬੰਦ ਪਿਆ ਆਏ ਸਕਾਟਲੈਂਡ ਵੀ ਬੰਦ ਪਿਆ ਆ ਲੋਕੋ ਕਰੋ ਆਪਣੇ ਕੰਟਰੋਲ ਕੀ ਰੱਖੋ ਕਰੋਨਾ ਨੂੰ ਫੇਸ ਮਾਸਕ ਪਾਵੋ ਹੱਥ ਧੋਵੋ ਘਰਾਂ ਨਾ ਜਾਵੋ ਸਰੀਰ ਉਹ ਵਪਾਰ ਆਪਣਾ ਸ਼ਹਿਰ ਦੇ ਜਾਇਆ ਕਰੋ